ਹੁਣ ਸਾਨੂੰ ਛੱਡਣ कोई ਕੋਈ ਬਹਾਨਾ ਨਹੀਂ ਲੱਭ ਰਿਹਾ ਤਾਂ ਸਾਨੂੰ ਗਲਤ ਦੱਸਣ ਲੱਗ ਪਿਓ ਉਹਦੋਂ ਤਾਂ ਗੱਲ ਲਾ ਕੇ ਕਹਿੰਦੇ ਸੀ ਤੁਸੀਂ ਜਿੱਦਾਂ ਦੇ ਹੋ ਨਾ ਬਸ ਮੇਰੇ